ਪੁੱਤਰ ਇਹ ਨਾਸ਼ਤਾ ਤੁਂਦੀ ਪਾਇਆ ਮਾਜੀ ਕੰਪਿਊਟਰ ਕਲਾਸ ਵਿੱਚ ਨਾ 20 ਮਿੰਟ ਰਹਿਗੇ ਨੇ ਤੇ ਮੈਂ ਲੇਟ ਨਹੀਂ ਹੋ ਸਕਦਾ ਪੁੱਤਰੇ ਜਦੋਂ ਤਿੱਕਰ ਤੂੰ ਵਾਪਸ ਨਹੀਂ ਨਾ ਆਏਂਗਾ ਮੈਂ ਹੀ ਸੋਚਦੀ ਰ੍ਹਾਂਗੀ ਕਿ ਮੇਰਾ ਪੁੱਤਰ ਬਗੈਰ ਨਾਸ਼ਤਾ ਕੀਤਿਆਂ ਚਲਾ ਗਿਆ ਮਾਜੀ ਮੈਂ ਨਾ ਕੈਂਟੀਨ ਤੋਂ ਚਾਰਸਲਾਈਸ ਖਾ ਲਾਂਗਾ ਤੇ ਤੁਸੀਂ ਬਿਲਕੁਲ ਫਿਕਰ ਨਹੀਂ ਕਰਨੀ ਅੱਛਾ ਪੁੱਤਰੇ ਅੱਲਾ ਮੇਰੇ ਲਾਲ ਨੂੰ ਕਦਮ ਕਦਮ ਤੇ ਕਾਮਯਾਬੀਆਂ ਅੱਛਾ ਮਾਜੀ ਖੁਦਾ হাফেজ ਅੱਛਾ ਪੁੱਤਰੇ ਫਿਰ ਆਮਨ ਲਓ ਜੀ ਜੇ ਤੇ ਬੱਕਰਾ ਹੋਵੇ ਨਾ ਜਿਵੇਂ ਆਪਣਾ ਮਲਕ ਸਾਹਿਬ ਦਾ ਰਜਿਆ ਪੁੱਜਿਆ ਉਹ ਪਤਾ ਕਿਵੇਂ ਵਾਜਾ ਕੱਢਦਾ ਜੇ ਆ ਬਾ ਆ ਜੇ ਹੋਵੇ ਤੂੰ ਮੜਾ ਜਿਆ ਤਿੰਨਾਂ ਜੜਾ ਦਾ ਪੁੱਠਾ ਬੱਕਰਾ ਤੇ ਉਹ ਭਾਜੀ ਬਾ ਜੀ ਅੱਲਾ ਕਰੇ ਰੌਣਕੇ ਐਂਜੀ ਲੱਗੀਆਂ ਰਿਆ ਚੰਗਾ ਮੈਨੂੰ ਚੱਲਣਾ ਅੱਛਾ ਸ਼ੁਕਰੀਆ ਆ ਨਾ ਜੀ ਵਾਲਿਕੁਮ ਸਲਾਮ ਚੱਜੇ ਕੀ ਹਾਲ ਹੈ ਤੁਹਾਡਾ ਸ਼ੁਕਰੀਆ ਅੰਦਰ ਆ ਭਈ ਆ ਸ਼ਾਕਰ ਪੁੱਤਰ ਤੇਰਾ ਹੀ ਦਰਸਾਰ ਸੀ ਬੋਹ ਮਲਕ ਸਾਹਿਬ ਮੇਰੀ ਤੇ ਮੱਲੇ ਚ ਫੁੱਲ ਟੌਰ ਬੰਨ੍ਹ ਦੀ ਜੇ ਇਸ ਤੋਫੇ ਲਈ ਤੁਹਾਡਾ ਸ਼ੁਕਰੀਆ ਆਕਰਦ ਆਇਆ ਸਰ ਓ ਨਹੀਂ ਨਹੀਂ ਸ਼ਾਕਰ ਯਾਰ ਨੂਰਦੀਨ ਮਰਹੂਮ ਦਾ ਪੁੱਤਰ ਨੇ ਤੇ ਇਸ ਰਿਸ਼ਤੇ ਨਾਲ ਤੂੰ ਮੇਰਾ ਪਤਰੀਆ ਲੱਗਾ ਸ਼ੁਕਰੀਆ ਕਾਦਾ ਪਰ ਤੁਸੀਂ ਹਾਲੇ ਤੀਕਰ ਬੱਕਰਾ ਨਹੀਂ ਖਰੀਦਿਆ ਓ ਜੀ ਓਏ ਕੁਰਬਾਨੀ ਲਈ ਜਾਨਵਰ ਕੋਈ ਐਵੇਂ ਨਹੀਂ ਆ ਜਾਂਦੇ ਨਾਲੇ ਸਾਡੇ ਮਲਕ ਹੋਰਾਂ ਨੇ ਤੇ ਉਹ ਜਾਨਵਰ ਲੈਣਾ ਹੁੰਦਾ ਜਿਹਦਾ ਇਲਾਕੇ ਜੋੜ ਹੀ ਕੋਈ ਨਾ ਹੋਵੇ ਉਹ ਬਾਦਸ਼ਾਹ ਦੇ ਪੁੱਤਰ ਹਰ ਸਾਲ ਹੀ ਤੇ ਮੈਂ ਸਭ ਤੋਂ ਮਹਿੰਗਾ ਜਾਨਵਰ ਖਰੀਦ ਕੇ ਲਿਆਉਣਾ ਤੇ ਐਸ ਸਾਲ ਵੀ ਇਸ ਤਰ੍ਹਾਂ ਹੀ ਫਿਰ ਤੇਰਾ ਵੀ ਤਾਂ ਫਰਜ਼ ਬੱਟ ਤੁਸੀਂ ਹੁਕਮ ਕਰੋ ਮਹਾਰਾਜ ਸਾਹਿਬ ਉਹ ਗੱਲ ਇਸ ਤਰ੍ਹਾਂ ਹੈ ਵੀ ਨਾ ਇਹ ਤੋਂ ਬਾਅਦ ਬਲਦੀ ਤੇ ਇਲੈਕਸ਼ਨ ਵੀ ਆ ਰਹੇ ਨੇ ਤੇ ਮੈਂ ਚਾਉਣਾ ਵਾ ਕਿ ਐਸ ਮੌਕੇ ਤੇ ਸਾਡੀਆਂ ਅਖਬਾਰਾਂ ਹੀ ਕੋਈ ਸ਼ਬਰਾਂ ਲੱਗ ਜਾਣ ਤਸਵੀਰਾਂ ਜਸਵੀਰਾਂ ਆ ਜਾਣ ਬਿਲਕੁਲ ਜੀ ਵੇਖੋ ਨਾ ਮਲਕ ਸਾਹਿਬ ਆਵਾਮ ਲਈ ਕੁਰਬਾਨੀ ਦੇ ਰਹੇ ਹਾਂ ਬਈ ਸ਼ਾਕਰ ਮੈਂ ਚਾਉਣਾ ਵਾ ਕਿ ਇਸ ਈਦ ਦੇ ਮੌਕੇ ਨੂੰ ਕੈਸ਼ ਕਰਾਇਆ ਜਾਵੇ ਬਈ ਲੋਕਾਂ ਨੂੰ ਪਤਾ ਲੱਗੇ ਵੀ ਬਲਖ ਸ਼ਾਨ ਵੀ ਹੁਣ ਮੈਦਾਨ ਚ ਆ ਗਈ ਵਾ ਵਾ ਬਲਖ ਸਾਹਿਬਾ ਇਹ ਤੇ ਤੁਸੀਂ ਬੜਾ ਠੀਕ ਮੌਕਾ ਚੁਣਿਆ। ਉਹ ਤੇ ਕੱਲ ਅਸੀਂ ਜਾ ਰਹੇ ਹਾਂ ਬੱਕਰ ਮੰਡੀ। ਕੁਰਬਾਨੀ ਦੇ ਜਾਨਵਰ ਖਰੀਦਣ। ਮੰਨ ਨਾ। ਫਿਰ ਮਲਕ ਸਾਹਿਬ ਤੇ ਚਾਰ ਕਾਲਮੀ ਖਬਰ। ਤਸਵੀਰ ਸਮੇਂ ਛਪੇਗੀ। ਵਾਹ ਵਾਹ ਵਾਹ ਵਾਹ। ਆਗੇ ਇਸ ਹਾਦਸੇ ਉਸ ਹਾਤ ਲੈ ਜੀ ਮਤਲਬ ਤੁਹਾਂ ਮਤਲਬ ਮੇਰਾ ਜੀ ਪਈ ਜੀ ਇਹ ਇਸ ਰਹੀ ਤੇ ਸਵਾਬ ਮਿਲਦਾ ਮਲਕ ਸਾਹਿਬ ਅਸਲਾਮੁਅਲੈਕਮ ਖਾਲਾ ਵਾਲੇ ਕੁਮ ਸਲਾਮ ਪਤਰੀ ਕੀ ਆਲੇ ਸ਼ੁਕਰ ਐ ਸਵੇਰੇ ਸਵੇਰੇ ਸਭ ਨੂੰ ਆਪਣੇ ਆਪਣੇ ਦੀ ਬੜੀ ਕਾਲੀ ਹੁੰਦੀ ਹੈ ਅੱਜ ਤੇ ਮੇਰਾ ਪੁੱਤਰ ਵੀ ਨਾਸ਼ਤਾ ਨਹੀਂ ਮੈਨੂੰ ਜਲਦੀ ਹੈ ਮੈਂ ਵੀ ਜਾਣਾ ਦਫ਼ਤਰ ਦੇਰ ਹੋ ਰਹੀ ਹੈ ਤੀਏ ਤੈਨੂੰ ਮੇਰੀਆਂ ਅੱਖਾਂ ਠਰ ਜਾਂਦੀਆਂ ਵੇਖ ਲਓ ਤੁਸੀਂ ਇਹ ਸ਼ਾਕਰ ਐਡਾ ਮਹਿੰਗਾ ਬੱਕਰਾ ਕਿੱਥੋਂ ਲੈ ਆਇਆ ਬਈ 6 7000 ਦਾ ਤੇ ਲਾਜ਼ਮੀ ਹੋਣਾ ਏ ਖਾਲਾ 5000 ਤੋਂ ਬਾਅਦ ਕੀ ਹੋਣੀ ਏ ਦੀ ਤਨਖਾਹ ਅਸਲਾਮੁਅਲੈਕ ਮਾਸੀ ਜੀ ਤੇ ਤੁਸੀਂ ਕਿਵੇਂ ਬਿਲਕੁਲ ਤੇ ਅੱਲਾ ਦਾ ਬੜਾ ਸ਼ੁਕਰ ਏ ਤੁਸੀਂ ਸੁਣਾਓ ਬਕਰੇ ਨੂੰ ਚੈਲ ਕਦਮੀ ਵਾਸਤੇ ਲਾਇਕ ਕਿ ਕਰ ਸੀ ਹਾਂਜੀ ਉਹ ਕਹਿੰਦੇ ਨੇ ਨਾ ਜੀ ਕਿ ਕੁਰਬਾਨੀ ਦੇ ਬਕਰੇ ਦੀ ਖਾਸ ਤਰ੍ਹਾਂ ਸੇਵਾ ਕਰਨੀ ਚਾਹੀਦੀ ਏ ਬੜਾ ਸਵਾਬ ਹੁੰਦਾ ਆਹੋ ਜੀ ਇਹੋ ਜੇ ਸਵਾਬ ਦੇ ਕੰਮ ਤੇ ਤੁਸੀਂ ਅਕਸਰ ਕਰਦੇ ਰਹਿੰਦੇ ਹੋ ਕੱਲ ਮੈਂ ਦਫ਼ਤਰੋਂ ਵਾਪਸੀ ਪਸੰਦ ਆ ਗਿਆ ਮੈਂ ਸਾਰੀ ਤਨਖਾਹ ਕਬੂਲ ਕਰੇ ਚੰਗਾ ਦੁਆ ਕਰਨਾ ਜਜ਼ਬਾ ਇਹਦਾ ਨੇ ਇੱਕ ਖਾਲਾ ਜੀ ਤੁਹਾਨੂੰ ਇਹ ਪਤਾ ਹੈ ਕਿ ਬੱਕਰਾ ਆਇਆ ਕਿੱਥੋਂ ਹੈ ਨਹੀਂ ਇਹ ਤੁਸੀਂ ਖਾਲਾ ਈਦਾ ਨੂੰ ਪੁੱਛਣਾ ਉਹ ਤੁਹਾਨੂੰ ਦੱਸੇਗੀ ਸਹੀ ਸਟੋਰੀ ਅੱਛਾ ਵਾਂਸੀ ਮੈਂ ਚਲਨੀ ਆ ਇਹਦਾ ਇਹਦਾ ਹੈ ਮਾਸੀ ਸलाम ਲੰਘਿਆ ਵਾਲੇਕੁਮ ਸਲਾਮ ਕੀ ਹਾਲ ਹੈ ਕੁੜੀ ਤੇਰਾ ਅੱਲਾ ਦਾ ਸ਼ੁਕਰ ਹੈ ਬਹਿ ਜਾ ਮਾਸ਼ਾਅੱਲਾ ਮਾਸ਼ਾਅੱਲਾ ਕਿੱਡਾ ਸੋਹਣਾ ਦੁਪੱਟਾ ਰੰਗਿਆ ਹੈ ਇਹਨਾ ਮਾਸੀ ਈਦ ਤੇ ਬੱਕਰਾ ਈਦ ਤੇ ਮਹੱਲੇ ਦੇ ਦੁਪੱਟੇ ਤੇ ਚੁੰਨੀਆਂ ਮੇਰੇ ਕੋਲ ਹੀ ਰੰਗਾਈ ਨੇ ਤੂੰ ਕਿਹੜਾ ਕਿਸੇ ਕੋਲੋਂ ਪੈਸੇ ਲੈਣੇ ਹੁੰਦੇ ਨੇ ਨਾ ਮਾਸੀ ਨਾ ਇਹੋ ਜਿਹੇ ਮੌਕੇਾਂ ਤੇ ਜਦੋਂ ਮਹੱਲੇ ਦੀਆਂ 3 ਪਹਿਨਾ ਸਮੋਚੇ ਕਰਦੀਆਂ ਨੇ ਨਾ ਤੇ ਮੇਰੇ ਲਈ ਇਹ ਹੋਈ ਬੜੀ ਖੁਸ਼ੀ ਦੀ ਗੱਲ ਹੋ ਜਾਂਦੀ ਹੈ ਵੇਖ ਨਾ ਇਹ ਤਾਂ ਸਾਰਾ ਮੱਲਾ ਤੇਰੇ ਨਾਲ ਦੁੱਖ ਸੁੱਖ ਸਾਂਝਾ ਵੀ ਤੇ ਕਰਦਾ ਹੈ ਨਾ ਇਹ ਤਾਂ ਗੱਲ ਹੈ ਮਸੀ ਮੈਂ ਤਾਂ ਤੁਹਾਨੂੰ ਇੱਕ ਗੱਲ ਦੱਸੀ ਭੁੱਲੀ ਗਈ ਨਾ ਠੀਕ ਹੈ ਉਹ ਤਾਂ ਸਬਾਹਤ ਨੂੰ ਕੀ ਗੱਲ ਸ਼ਾਕਰ ਦੀ ਮਾਂ ਕਹਿ ਰਹੀ ਸੀ ਕਿ ਉਹ ਸ਼ਾਕਰ ਲਈ ਸਬਾਹਤ ਦਾ ਰਿਸ਼ਤਾ ਮੰਗਨ ਆਲੀਗੀ ਇਹ ਕਿਵੇਂ ਹੋ ਸਕਦਾ ਤੈਨੂੰ ਪਤਾ ਹੈ ਸਬਾਹਤ ਤੇ ਇਲਿਆਸ ਇੱਕ ਦੂਜੇ ਨੂੰ ਪਸੰਦ ਕਰਦੇ ਨੇ ਪਰ ਮਾਸੀ ਹੋਣਾ ਤਾਂ ਓਹੀ ਹੈ ਨਾ ਜੋ ਪਾਹਨੀ ਚਾਹੇਗਾ ਤੇ ਅੱਜਕੱਲ੍ਹ ਪਾਹਨੀ ਦਾ ਮਲਕ ਜੇ ਸ਼ਾਨ ਨਾਲ ਬੜਾ ਉੱਠਣਾ ਬੈਠਾ ਸਮਝ नहीं ਲੱਗੀ मासी तू भी ਬੜੀ ਬੋਲੀ ਮਲਕ ਜ਼ੇਸ਼ਾਨ ਉਹ ਬੰਦਾ ਹੈ ਜਿਹੜਾ ਬਗੈਰ ਗਰਸ ਤੋਂ ਨਾ ਕਿਸੇ ਤੇ ਆਣਾ ਵੀ ਖਰਚ ਨਹੀਂ ਕਰੇ ਤੇ ਮੈਨੂੰ ਲੱਗਦਾ ਹੈ ਕਿ ਮਲਕ ਜ਼ੇਸ਼ਾਨ ਨੂੰ ਸ਼ਾਕ ਨਾਲ ਜ਼ਰੂਰ ਕੋਈ ਨਾ ਕੋਈ ਘਰ ਸੀ ਭਾਈ ਜਨ ਐ ਕਿ ਤੂੰ ਵੀ ਹਰ ਵੇਲੇ ਮਤਾਲੀ ਅੱਜਕੱਲ ਦੇ ਨੌਜਵਾਨ ਸਸਪੈਂਸ ਤੇ ਸੰਤਨੀ ਖੇਜ਼ ਕਿਸਮ ਦੇ ਡਾਇਰੈਸ ਪੜਦੇ ਨੇ ਤੇ ਤੁਸੀਂ ਪੜਨ ਦੇ ਕਾਸ਼ ਠਕਾਰੀ ਦੀਆਂ ਕਿਤਾਬਾਂ ਐਸ ਲਈ ਕਿ ਸ਼ੇਖ ਉਪਰੇ ਜਾ ਕੇ ਜ਼ਰੇ ਫਾਰਮ ਸੰਭਾਲਣਾ ਚਾਹੁੰਦਾ ਹੈ ਅਮੀ ਜਾਨ ਇਹਦੇ ਚ ਕੀ ਬੁराई ਮਲਕ ਮਲਕ ਜੀ ਸ਼ਾਨ 1.5 ਲੱਖ ਦੇ ਬਕਰਾਂ ਦੀ ਜੋੜੀ ਖਰੀਦਦੇ ਹੋਏ ਯਾਰ ਮੇਰਾ ਖਿਆਲ ਹੈ ਮਲਕ ਨੂੰ ਐਵੀ ਵੀਡੀਓ ਤੇ ਤੇ ਦੇ ਦੇਣੀ ਚਾਹੀਦੀ ਹੈ ਉਹਦੇ ਨਾਲ ਹੋਰ ਮਸ਼ਹੂਰੀ ਹੋਵੇਗੀ ਕੀ ਹੈ ਔਰ ਕੀ ਮੈਂ ਸੋਚ ਰਿਹਾ ਮਾਂ ਇਸ ਮਹਿੰਗਾਈ ਦੌਰ ਵਿੱਚ ਅਸੀਂ ਕੁਰਬਾਨੀ ਕਿਸ ਤਰ੍ਹਾਂ ਦੇਾਂਗੇ ਉੱਤੋਂ ਵਾਲੇ ਕੁਰਬਾਨੀਆਂ ਦੀਆਂ ਬਾਤ ਖ਼ਬਰਾਂ ਛਾਪ ਕੇ ਸਾਡਾ ਜਿੰਨਾ ਹਰਾਮ ਕਰ ਛੱਡਦੇ ਨੇ ਯਾਰ ਮੈਨੂੰ ਤੇ ਸਮਝ ਨਹੀਂ ਆਣ ਈ ਇਹ ਨਮਾਇਸ਼ ਕਦ ਲਈ ਹੋ ਰਹੀ ਪਰ ਮੈਨੂੰ ਪਤਾ ਹੈ ਪਰ ਇਹਦੇ ਤੇ ਗੱਲ ਫੇਰ ਕਰਾਂਗੇ ਕਦੀ ਜੀ ਅਸਲਾਮੁਅਲੈਕੁਮ ਦਾਦੀ ਜੀ ਵਾਲੇਕੁਮ ਅਸਲਾਮ ਜੀਉਂਦਾ ਰਹੇ ਬੇਬੇ ਅਸਲਾਮੁਅਲੈਕੁਮ ਵਾਲੇਕੁਮ ਅਸਲਾਮ ਅਮੀ ਜੀ ਅੱਬਾ ਜੀ ਦੀ ਤਸਵੀਰ ਦਾ ਖੌਲ ਜ਼ਰਾ ਪਾ ਇਹਨੂੰ ਜਿਹੜੀ ਅੱਜ ਅਖਬਾਰ ਦੇ ਪਹਿਲੇ ਸਫੇ ਤੇ ਸਪੀ ਹੈ مالک سری شان قربانی کے 3 لاکھ کے جانور خریدتے ہوئے۔ میدان کی ہے۔ ابا جان قربانی دے مقدس فریضے نو بھی اپنی تشہیر لے استعمال کرنا چاہندے۔ ਕੇ غرور ਤੇ تکبر ਨਾਲ ਗਰੀਬਾਂ ਦਾ ਜੀਣਾ ਹਰਾਮ ਕਰ دیا۔ ਉਹੋ ਦਾਦੀ ਜੀ ਤੁਹਾਡੇ ਖਿਆਲਤ ਬੜੇ ਪੁਰਾਣੇ ਨੇ ਤੇ ਬੰਦੇ ਨੂੰ ਅੱਜ ਕੱਲ ਦੇ ਹਾਲਾਤ ਦੇ ਨਾਲ ਚੱਲਣਾ ਚਾਹੀਦਾ ਨਾਲੇ ਤੁਹਾਨੂੰ ਕੀ ਪਤਾ ਹੋਏ ਇਹ ਮੀਡੀਆ ਦਾ ਦੌਰ ਹੈ ਤੇ ਹਤੇ ਹਰ ਬੰਦਾ ਆਪਣਾ ਨਾਕੈਸ਼ ਕਰਵਾਉਂਦਾ ਤਮੀਜ਼ ਜਿਹੜੇ حضرت ابراہیم علیہ السلام ਨੇ ਅੱਲਾਹ ਤਾਲਾ ਦੀ ਰਜ਼ਾ ਵਾਸਤੇ ਕੀਤੀ ਸੀ ਮਾਸ਼ਾਅੱਲਾ ਮਾਸ਼ਾਅੱਲਾ ਤੇ ਨਾਲੇ ਸਾਨੂੰ ਇਹ ਸਬਕ ਦਿੱਤਾ ਦੀ ਮਰਜ਼ੀ ਅੱਗੇ ਆਪਣਾ ਦੀਆਂ ਹਾਜਤਾਂ ਪੂਰੀਆਂ ਕਰੇ ਅਪਵਾ ਤੁਹਾਡਾ ਪੁੱਤਰ ਜ਼ੀਸ਼ਾਨ ਬੜੀ ਮੁੱਦਤ ਤੋਂ ਇਸ ਇਲਾਕੇ ਦੀ ਖਿਦਮਤ ਕਰ ਰਿਹਾ ਹੈ ਮੈਨੂੰ ਜਾਣਨੀ ਜਿਹੜੀ ਉਹ ਖਿਦਮਤ ਕਰ ਰਿਹਾ کاروبار تے خدمت وچ بڑا فرق ہوندا ہے۔ اللہ بندے دی نیت ویکھدا ہے۔ اونوں اے نمائش پسند نہیں۔ اماں جی، تسی تے پتہ نہیں کیہو جیے گلاں پہ کردے ہو۔ امی جان بس بیٹھن رہندیو۔ تو ہمیشہ دادی دی حمایت کری۔ میرا ہتھ دی پتھر ਬਾਜੀ ਤੁਸੀਂ ਨਾਸ਼ਤਾ ਕਰਕੇ ਬਰਤਨ ਕਿਚਨ ਵਿੱਚ ਰੱਖ ਦੇਣਾ ਮੈਂ ਆਫਿਸ ਤੋਂ ਆ ਕੇ ਧੋ ਲਾਂਗੀ। ਧੀਏ ਮੈਂ ਫੈਸਲਾ ਕੀਤਾ ਕਿ ਛੇਤੀ ਤੋਂ ਛੇਤੀ ਨਾ ਇਸ ਮਹੱਲੇ 'ਚ ਇੱਕ ਪਰਚੂਮ ਦੀ ਦੁਕਾਨ ਖੋਲਣਾ। ਫੇਰ ਤੈਨੂੰ ਨੌਕਰੀ ਦੀ ਲੋੜ ਨਹੀਂ ਰਹਿ ਗਈ। ਅੱਬਾ ਜੀ ਇਹ ਤੁਸੀਂ ਪਿਛਲੇ ਸੋਚ ਰਹੇ ਹੋ। ਮੇਰੀ ਤਨਖਾਹ ਨਾਲ گزارਾ ਤੇ ਹੋ ਰਿਹਾ ਨਾ ਫਿਕੀ ਜ਼ਰੂਰਤ ਹੈ। ਪੁੱਤਰੀ ਤੇਰੇ ਹੱਥ ਵੀ ਤੇ ਭੀਲੇ ਕਰਨੇ ਨੇ। ਛੱਡੋ ਭਰੇ ਇਹ ਵਕਤ ਆਏਗਾ ਦੇਖਿਆ ਜਾਏਗਾ। ऐ सवारी भी असी कुर्बानी नहीं दे सकंगे अब्बा जी मैं कोशिश कर रही हैं कि मेनू दफ्तर तो एडवांस मिल जाए ये एडवांस मिल गया तेसी गांडी कुर्बानी जरूर हिस्सा पावांगे چلتی ہے نہیں کرتا اچھا ابا جی اے ਤੁਸੀਂ تھوڑے سے پیسے رکھو سودا سال واسطے تے ہاں جان دی دفعہ دروازیاں نو تالا لا کے جانا تسی پچھدا وی پل گئے سو ٹھیک ہے اچھا ابا جی خدا حافظ अद्धी ਖੁਰਾਕ ਇਹਨਾਂ ਦੀ ਤੂੰ ਖਾ ਜਾਂਦਾ। ਉਹ ਵੱਖਰੀ ਗੱਲ ਹੈ ਤੈਨੂੰ ਲੱਗਦਾ ਨਹੀਂ। ਆਪਾ। ਲੋ ਵੀ ਭਰਾ ਉਹ ਵੱਡੀ ਨੇੜੇ ਆ ਗਈ ਏ ਤੇ ਬਾਗਾ ਕੱਸ ਲਵੋ। ਬਾਗਾ ਕੱਸ ਲਈਏ? ਉਹ ਕਦ ਲਈ? ਖੱਲਾਂ ਇਕੱਠੀਆਂ ਕਰਨੀਆਂ। ਐ ਕਿ ਸਾਨੂੰ ਸਿਰ ਧਰਦੀ ਬਾਦੀ लेकिन یار اے تے لیکن سانو الیاس تے یوسف دا تاوان درکار نا تے او کدی کسی مشن وچ پیچھے رہنے اے ویلفئر سوسائٹی انہاں دے دم نال ہی تے قائم اے سانو فخر اے کہ ساڈے شہر دے وچ یوسف تے الیاس ورگے نوجوان پیدا ہوئے نے جڑے محنت تے یقین رکھدے سانو انہاں دی باواں بان کے چلنا پاوے گا ہاں تادی ساڈے شہر ترقی کر سکدے میری دعا اے یار کہ جس ਇੱਕ ਦੂਜੇ ਦੇ ਮੋਡਮ ਨਾਲ ਮੋਡਮ ਲਾ ਕੇ ਤੁਰੇ ਸਾਡਾ ਪਾਕਿਸਤਾਨ ਤਰੱਕੀ ਤੇ ਉਪਸ਼ਾਲ ਦੇ ਬਕਰਾਂ ਦਾ ਜ਼ਿਕਰ ਤਾਂ ਪੂਰੇ ਸ਼ਹਿਰ ਚ ਨੇ ਨੇ ਹੋਏ ਨੇ ਪਤਾ ਪੂਰੇ ਇਲਾਕੇ ਦੇ ਲੋਕ ਵੇਖਣ ਆ ਰਹੇ ਨੇ ਆਖਾ ਦੇਖੀਏ ਕਿਦਨੇ ਮਾਮਾ ਜੀ ਵੀ ਢੇਰੇ ਤੇ ਨਾ ਹੁਣ ਨਹੀਂ ਅੱਬਾ ਜੀ ਤੇ ਕਿਸੇ ਨੂੰ ਮਿਲਣ ਨੇ ਤੇ ਫਿਰ ਉਹ ਤੇਰੇ ਪਿਆਰੇ ਭਾਈ ਕਿੱਥੇ ਨੇ ਬਾਇਨ ਨੇ ਤੇ ਵੈਲਫੇਅਰ ਸੁਸਾਇਟੀ ਦਾ ਦਫਤਰ ਬਣਾਇਆ ਹੈ ਇਲਿਆਸ ਨਾਲ ਮਿਲ ਕੇ ਕਿ ਕੀ ਫਜ਼ੂਲ ਸ਼ੌਕ ਪਾਲ ਲਿਆ ਯੂਸਫ ਨੇ ਵੀ ਆਹ ਪੁੱਛੀ ਜਰਾ ਸਾਡੇ ਆਖੇ ਦੇ ਕੋਈ ਨਹੀਂ ਲੱਗਦੇ ਸ਼ਾਇਦ ਤੇਰੀ ਗੱਲ ਹੀ ਮੰਨ ਲੈ ਮਗੀਤਰ ਜੋ ਹੈ ਚਲ ਅਸਾਂ ਚਲੀਏ ਹਾਂ ਚੱਲ ਚਲੀਏ बस ठीक है پھر اسی آ رہے ہیں تہاڈے گھر تے رو نو تیرے تے یوسف دے بیا دی تاریخ رکھن کس رچنی کر کے السلام دے دے علیکم سلام ماشاءاللہ لوکی ٹھیک تعریف کر رہے بڑی سونی جوڑی لگ رہی ہے ਕਿਉਂ ਘਰ ਦੇ ਹਰ ਫਰਦ ਵਾਸਤੇ ਅਲੱਗ ਜਾਨਵਰ ਲੈ ਕੇ ਆਉਂਦੇ ਨੇ ਇਸ ਵਾਰੀ ਵੀ ਸੱਤ ਬکریاں ਆਣਗੇ ਵੱਡਾ ਲੋਡਰ ਭਰ ਕੇ ਆਏਗਾ ਤੁਸੀਂ ਇੱਥੇ ਕੀ ਕਰ ਰਹੇ ਹੋ ਘਰ ਆਏ ਮਹਿਮਾਨ ਨੂੰ ਸलाम ਕਰੀ ਦੇ ਵਾਲੇਕੁਮ ਅਲੈਕੁਮ ਸਲਾਮ ਅੱਬਾ ਜੀ ਕਹਿ ਰਹੇ ਸਨ ਅਜੇ ਹੁਣੇ ਆ ਰਹੇ ਆ ਆਪਣੇ ਫਾਰਮ ਤੇ ਉਹ ਹੋ ਪਾਈ ਜਾਨ ਤੇ ਕਹਿਂਦੀਆਂ ਗੱਲਾਂ ਨੇ ਸ਼ਾਦੀ ਦਾ ਵਾਦਾ ਭਾਬੀ ਦੀ ਮਰਜ਼ੀ ਚੱਲੇਗੀ ਅੱਛਾ ਅੱਛਾ ਚਲੋ ਠੀਕ ਐ ਅੰਦਰ ਜਾਵਾ ਬੋਧ ਦੇਖ ਲੇਤੀ ਤੁਸੀਂ ਮਾਈਂ ਬੰਦਨ ਵਾਣਾ ਰੁੱਖਾ ਵੀ ਨਹੀਂ ਹੋਣਾ ਚਾਹੀਦਾ ਚੱਲ ਚਲ ਕਰ ਲੈ ਤੂੰ ਤੇ ਬੋਲ ਦੇ ਲੈ ਤੂੰ ਤੇ ਠੀਕ ਕਰ ਲੈ ਇਲਿਆਸ ਇਹ ਤੇ ਰਹਿਣ ਸੀ ਅਸਤੇ ਆਖਰੀ ਸੈਮੈਸਟਰ ਹੋਏਗਾ ਨਾ ਪਰ ਸ਼ਾਇਦ ਇਸ ਸੈਮੈਸਟਰ ਵਿੱਚ ਮੈਂ ਦਾਖਲਾ ਨਾ ਜਮਾ ਕਰਾ ਸਕਾਂ ਕਿਉਂ ਕੀ ਹੋਇਆ ਪਿਛਲੇ ਸਾਲ ਤੇ ਮੇਰੇ ਕੋਲ ਟਿਊਸ਼ਨ ਵਰਕ ਹੈ ਸੀ پر اس دفعہ میرے کوئی پیشنٹ نہیں تے پھر ماں جی تے میری فیس پڑھنے لے اپنا ذمے وچ نہیں تیار ہے۔ پر میں منع نہ کر دیتا۔ یا اگر تو کرے تے میں ڈاکٹر تو ایڈوانس لا لوں۔ نہیں کوئی گل نہیں۔ میں اگلے سمسٹر وچ داخلہ کلا دیاں گا۔ تے پھر اس تو بعد مینوں چنگی جاب وی مل جائے گی۔ لیکن لیکن اس طرح تے بہت دیر ہو جائے گی یاس۔ دیکھ کدی میرا ابا جی میرے بارے کوئی فیصلہ نہ کر لے۔ تو بہت ਇਹ ਤਾਂ ਸਭ ਕਿਸਮਤ ਹੀ ਖੇਡ ਹੈ ਪਤਾ ਨਹੀਂ ਕਿਸਮਤ ਕੀ ਫੈਸਲਾ ਕਰਦੀ ਹੈ ਅlias ਤੂੰ ਨਾ ਮੈਂ ਇੰਤਜ਼ਾਰ ਕਰ ਸਕਨੀ ਹਾਂ ਜਿਹੜੀ ਤਮਾ ਤੇ ਲਾਲਚ ਦੀ ਹੈ ਨੇਰੀ ਚਾਰ ਚਫੇਰੇ ਝੁੱਲੀ ਹੋਈ इन्हें हौली हौली अक्सर ਬੰਦਿਆਂ ਨੂੰ ਆਪਣੇ ਘੇਰੇ ਵਿੱਚ ਲੈ ਲੇ ਪਰ ਬੰਦਾ ਉਹ ਏ ਜਿਹੜਾ ਇਨਾਂ ਅੰਨੀਆਂ ਹਨੇਰੀਆਂ ਵਿੱਚ ਵੀ ਆਪਣੀ ਬੰਦਿਆਈ ਤੇ ਪੱਕੇ ਪੈਰੀ ਖਲੋਤਾ ਰਹੇ ਜੀ ਦਾ ਜੀ ਬਟਾ ਜਿਹੜੇ ਲੋਕ ਇਸ ਗੁਮਾਨ ਵਿੱਚ ਨੇ ਨਾ ਕਿ ਰੁਪਿਆ ਲੱਖਾਂ ਤੇ ਕਰੋੜਾਂ ਜਮਾ ਕਰਨ ਵਾਲੇ ਵੀ ਅਖੀਰ ਇਸ ਦੁਨੀਆ ਤੋਂ ਖਾਲੀ ਹੱਥ ਚੁਰ ਜਾਂਦੇ ਨੇ ਬਸ ਜੇ ਕੁਝ ਰਹਿ ਜਾਂਦਾ ਤੇ ਉਹ ਚਾਰ ਨੇਕੀਆਂ ਹੀ ਨੇ ਜਿਹੜੀਆਂ ਬੰਦਾ ਕਿਸੇ ਬੰਦੇ ਨਾਲ ਕਰ ਜਾਂਦਾ ਜੰਦੀ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਮੇਰੇ ਬੇਟੀ ਤੂੰ ਤਾਂ ਮੇਰੀਆਂ ਸੁਣ ਲੈਣਾ ਪਰ ਮੈਂ ਇਹੋ ਹੀ ਗੱਲਾਂ ਕਦੋਂ ਦੀ ਤੇਰਪਿਓ ਨਾਲ ਵੀ ਕਰ ਰਹੀ ਉਹ ਪਤਾ ਨਹੀਂ ਕਿਹੜੀ ਦੁਨੀਆ ਫਟਾ ਕਰਨ ਦੇ ਨਸ਼ੇ ਵਿੱਚ ਡੁੱਬਿਆ ਹੋਇਆ ਹੈ ਮੇਰੀ ਕਿਸੇ ਗੱਲ ਤੇ ਕਾਨੀ ਨਹੀਂ ਦਰਦਾ ਯੂਸਫ ਚਲ ਤਨ ਤੇਰੇ ਅੱਬਾ ਜੀ ਬੁਲਾ ਰਹੇ ਨੇ ਜੀ ਅਮਜੀ ਜਾ ਰਹੇ ਮਾਜੀ ਅਸੀਂ ਸਾਰੇ ਤੁਹਾਡਾ ਪੁੜਾ ਦੱਬ ਕਰੀਏ ਸਾਨੂੰ ਸਾਡੇ ਹਾਲਤੇ ਰਹਿਣ ਦੇ ਅਸੀਂ ਆਪਣਾ ਬੁਰਾ ਭਲਾ ਖੁਦ ਸਮਝ ਸਕਦੇ ਆ ਸਾਡੇ ਯੂਸਫ ਨੂੰ ਫੁਰਾਇਪਾਨ ਦੀ ਕੋਸ਼ਿਸ਼ ਨਾ ਕਰੋ ਉਹਨੂੰ ਸਾਡੀ ਮਰਜ਼ੀ ਨਾਲ ਜੀਣ ਦਿਓ ਇਹ ਕੀ ਕਹਿਣਾ ਕੀ ਹੈ ਮੈਂ ਆਪ ਬੜੇ ਗੁਨਾਹਗਰ ਮੈਂ ਤੇ ਬਸ ਉਸ ਅੱਗ ਤੋਂ ਡਰਨੀ ਆ ਜਿਹੜੀ ਅਸੀਂ ਹਾਲੇ-ਦੁਆਲੇ ਬਾਲੀ ਕੀ ਬਣੇਗਾ ਸਾ ਠੀਕ ਹੈ ਤਾਰੇ ਪੁੱਤਰ ਨੂੰ ਕਹਿੰਦੀ ਆ ਤਾ ਤੁਹਾਨੂੰ ਪਿੰਡ ਘਰ ਦੇਵੇ ਉੱਥੇ ਇਕੱਲੇ ਬਹਿ ਕੇ ਅੱਲਾ ਅੱਲਾ ਕਰਨਾ ਬੈਠਾ ਰਹਿਣਾ ਉਹ ਤੇਰੀ ਉਮਰ ਹੈ ਕੋਈ ਅੱਥਿਆ ਖੇਡਿਆ ਕਰ ਕੋ ਕੋ ਬੱਕਰੇ ਲੈ ਕੇ ਬਾਜ਼ਾਰ ਦੇ ਦੋ ਚਾਰ ਚੱਕਰ ਲਾ ਕੋਈ ਲੋਕਾਂ ਨੂੰ ਪਤਾ ਲੱਗੇ ਵੇ ਅਸੀਂ ਵੀ ਈਦੀਆਂ ਤਿਆਰੀਆਂ 'ਤੇ ਕਰਦੇ ਹਾਂ ਮਲਕ ਜੀ ਇਹ ਹੋਈ ਤੇ ਮੌਕੇ ਹੁੰਦੇ ਨੇ ਓਏ ਤੂੰ ਵੀ ਕੁਝ ਸਮਝ ਲੈ ਜੀ ਜੀ ਬੱਜ ਜੀ ਆ ਬਾਜੀ ਕੀ ਹੋਇਆ ਇਹ ਤੂੰ ਜਿਹੜੇ ਮੁੰਡਿਆਂ ਦੇ ਨਾਲ ਫਿਰਦਾ ਨਾ ਇਹ ਮੈਨੂੰ ਬਰਾਬਰ ਦੇ ਲੋਕ ਨਹੀਂ ਕੱਲ ਨੂੰ ਅਸੀਂ ਉਹਨਾਂ ਕੋਲੋਂ ਵੋਟ ਮੰਗਣੇ ਨੇ ਤੇ ਉਹਨਾਂ ਤੇ ਸਾਡਾ ਕੋਈ ਰੋਕ ਚੋਕ ਲੈਣਾ ਚਾਹੀਦਾ ਬਿਲਕੁਲ ਜੀ ਉਹ ਵੇਖੋ ਨਾ ਮਲਕ ਸਾਹਿਬ ਇਹਨਾਂ ਛੋਟੇ ਛੋਟੇ ਲੋਕਾਂ ਤੇ ਜਿ ਨਜਰਾ ਤਰਾਛੜਾ ਕੱਢੀ ਰੱਖੀਏ ਨਾ ਤਾਂ ਇਹਨਾਂ ਨੂੰ ਪਤਾ ਲੱਗੇ ਵੀ ਤੁਸੀਂ ਚੀਜ਼ ਕੀ ਹੋ ਮਲਖ ਜੀ ਐ ਹਸੂ ਤੇ ਬੜੀਆਂ ਮਸ਼ਕਰੀਆਂ ਕਰਨ ਲੱਗ ਪਏ ਓਏ ਆਓ ਜੀ 2 4 ਲੀਟਰ ਲੱਗ ਜਾਣ ਤੇ ਸਾਰੀਆਂ ਮਸ਼ਕਰੀਆਂ ਪੁੱਲ ਜਾਏਗਾ ਪੇ ਮਲਖਾ ਲੀਟਰਾਂ ਦੀ ਕਾਹੀ ਲੋ ਰਹੀ ਤੁਸੀਂ ਘੂਰ ਕੇ ਵੇਖੋ ਮੇਰੇ ਨਾਲ ਮੈਂ ਬਹੁਤ ਤੋਬਾ ਤੋਬਾ ਮੇਰੀ ਤੋਬਾ ਤੂੰ ਬੜਾ ਤੋਬਾ ਬਈ ਇਹ ਤਾਂ ਪੈਸੇ ਹੁੰਦੀ ਗੱਲ ਹੈ ਜਿਹਦੇ ਕੋਲ ਪੈਸੇ ਆਉਣਗੇ ਉੱਪਰਸ ਨਾਲ ਕੱਢੇ ਗਈ ਐ ਤੇ ਕੋਲ ਹੋਣ ਦੀ ਗੱਲ ਹੈ ਕਿਸੇ ਕੋਲ ਕੁਕੜੀ ਜ਼ਬਾ ਕਰਨ ਵਾਸਤੇ ਪੈਸੇ ਨਹੀਂ ਤੇ ਕਈ ਲੱਖਾਂ ਦੇ ਜਾਨਵਰ ਲੈ ਆਉਂਦੇ ਨੇ ਮਾਂ ਤੇ ਤੈਨੂੰ ਕਿਉਂ ਹੋਇਆ ਤੂੰ ਕਿ ਰੋ ਰਹਾ ਹੈ ਨਾ वैसे आपा इदा एक गल है, मलक ਮਲਕ ने ਨੇ ਕੁਰਬਾਨੀ ਵਾਸਤੇ ਜਿਹੜੇ ਜਾਨਵਰ ਖਰੀਦੇ ਨੇ ਉਹਨਾਂ ਨੂੰ ते ਕੇ ਤੇ ਮੇਰਾ ਦਿਲ ਕਰਦਾ ਏ ਕਿ ਬੰਦਾ ਜਦੋਂ ਵੀ ਬਕਰੇ ਖਰੀਦੇ ਤੇ ਇਹੋ ਜਿਹੇ ਖਰੀਦੇ ਮੈਂ ਤੇ ਵੇਖ ਆਈਆਂ ਬکریاں ਦੀ ਜੋੜੀ ਨੂੰ ਉਹਨਾਂ ਨੂੰ ਵੇਖ ਕੇ ਇੰਜ ਇਹ ਤਾਂ ਕੰਮ ਹੀ ਐ ਵੀ ਜਦੋਂ ਵੀ ਮਲੇ ਵਿੱਚ ਕਿਸੇ ਨੂੰ ਚੰਗਾ ਕਪੜਾ ਪਾਇਆ ਦੇਖ ਲੈਂਦੀ ਐ ਤੇ ਉਹਦੇ ਪਿੱਛੇ ਹੀ ਪੈ ਜਾਂਦੀ ਐ ਤੂੰ ਘੜੀ ਪਹਿਨੀ ਹੋਈ ਐ ਤੇਰੇ ਪਿੱਛੇ ਮੈਂ ਕਿਦੋਂ ਹੱਥ ਹੋ ਕੇ ਪਈ ਆ ਤੇ ਬੱਸ ਬੱਸ ਵੀ ਆਪਸ ਵਿੱਚ ਨਾਰਾਜ਼ ਹੋਣ ਦੀ ਲੜਨ ਦੀ ਕੀ ਮੈਂ ਇਹ ਸੋਚ ਰਹੀ ਹਾਂ ਬਾਜੀ ਕਿ ਜੇ ਮੈਨੂੰ ਦਫ਼ਤਰੋਂ ਐਡਵਾਂਸ ਮਿਲ ਜਾਣਾ ਤੇ ਮੈਂ ਇਸ ਵਾਰੀ ਗਾਂਹ ਚ ਹਿਸਾਬਾ ਪਾ ਦਵਾਂ। ਅੱਛਾ। ਲਾਇਆ ਕਿ ਇਸ ਵਾਰੀ ਤੇ ਕਮਸ ਕਮ 300 ਬਾਕੀ ਜਾਂਦਾ ਵਗੈਰਾ ਵੀ ਕਾਫੀ ਇਕੱਠਾ ਹੋਈਏਗਾ। ਪਿਆਸ ਹੈਗੀ। ਇਹ ਸਾਡੇ ਮਲੇਚ ਸਕੂਲ ਹੈਗਾ। ਉਹਦਾ ਫਰਨੀਚਰ ਟੁੱਟ ਟੜ ਗਿਆ ਹੈ। ਯਾਰ ਬੜੀ ਚੰਗੀ ਗੱਲ ਕੀਤੀ ਤੇਰਾ ਕੀ ਖਿਆਲ ਯੂਸਫ? ਇਹ ਹਰਾਜ ਤੇ ਕਰ ਮੈਂ ਕਦੇ ਤੇਨੈ ਇਖਲਾਕ ਕੀਤਾ ਹੈ ਤੂੰ ਪਹਿਲੀ ਕਲਾਸ ਤੋਂ ਤੇ ਤੇਰੀ ਤੇ ਫਿਰ ਤੇ ਤੂੰ ਬਹੁਤ ਐ ਤੇ ਅਜੇ ਅਸੀਂ ਆਪਣੇ ਇਲਾਕੇ 'ਚ ਕੰਪਿਊਟਰ ਸੈਂਟਰ ਖੋਲਣਾ ਜਿਹਦਾ ਇੰਚਾਰਜ ਤੂੰ ਪਹਿਲਾਂ ਤੇ ਕਰ ਲਵਾਂ ਤੇ ਹੋ ਹੀ ਜਾਣਾ ਫਿਰ ਲਾਸਟ ਸੈਮਿਸਟਰ ਤੇ ਰਹਿ ਗਿਆ ਤੇਰਾ ਆਹੋ ਬਸ ਆਖਰੀ ਸੈਮਿਸਟਰ ਹੀ ਰਹਿ ਗਿਆ ਯਾਰ ਇਲਾਜ ਇਹਨਾਂ ਨੂੰ ਦੱਸਣਾ ਕਿਉਂ ਕਹਿ ਰਿਆਂ ਕਬਰਾਂ ਨਾ ਅੱਲਾ ਸਭ ਠੀਕ ਕਰੇਗਾ ਮਲਕ ਸਾਹਿਬ ਮੈਂ ਸਾਰੇ ਲਾਕੀ ਦਾ ਸਰਵੇ ਕਰ ਲਿਆ ਤੇ ਇਹ ਹੈਗੀ ਜੇ ਨਵੀਂ ਵੋਟਰ ਲਿਸਟ ਪੋਲਿੰਗ ਸਕੀਮ ਵੀ ਮੈਂ ਆਪ ਤਿਆਰ ਕਰਾਂਗਾ ਮਲਕ ਸਾਹਿਬ ਬਸ ਇਹ ਸਮਝੋ ਕਿ ਤੁਹਾਡੀ ਕਾਮਯਾਬੀ ਪੱਥਰ ਤੇ ਲਕੀਰ ਹੈ ਵਾਹ ਸਮਝਦਾਰੀ ਵਾਲੀ ਗੱਲ ਸ਼ਾਕਰ ਪੁੱਤਰ ਤੇਰੇ ਵਰਗੇ ਅੰਦਰ ਦੀ ਘਾਟ ਹੀ ਦੇ ਮਰਗ ਸਾਹਿਬ ਇਲਾਕੇ ਦੇ ਤੇ ਆਪਣੇ ਇਲੈਕਸ਼ਨ ਲੜਨ ਦਾ ਐਲਾਨ ਕਰ ਦਿਓ ਵੇਖੀ ਜਾਏਗੀ ਤੇ ਈ ਤੋਂ ਬਾਅਦ ਅੱਤੇ ਡੇਰੇ ਤੇ ਇਹ ਮਿਲਨ ਪਾਰਟੀ ਰਖਾਂਗੇ ਲੋਕਾਂ ਨੂੰ ਖਾਵੇ ਖਵਾਓ ਤੇ ਵੋਟ ਦਿਨਾਓ ਆਹੋ ਮਲਭਈ ਆਪਣਾ ਇਲੈਕਸ਼ਨ ਤੇ ਖਾਣ ਪੀਣ ਦੀ ਇਜਾਜ਼ਤ ਨਹੀਂ ਹੁੰਦੀ ਪਹਿਲਾਂ ਹੀ ਵਾਲਾ ਹੈ ਪਤਾ ਕਿ ਮੈਂ ਮਾਪਿਆਂ ਦੀ ਕੱਲੀ ਕੱਲੀ ਧੀ ਆ ਤੇ ਕੱਲ ਸਾਰੀ ਜਾਇਦਾਦ ਅੱਬਾ ਜੀ ਮੇਰੇ ਨਾਂ ਤੇ ਹੋਣੀ ਹੈ ਤੇ ਤੇਰੀ ਹੈ ਨਾ تے پھر تو اپا جی تی شرط مان کیوں نہیں لیندا فایزا میں تنو کتنی دفعہ دسا میں اپنی آزادی تے اپنی مرضی دا سودا نہیں کر سکتا یوسف تن پتہ ہے نا کیسی بچپن دے منگیتر اس گل تو میں کبھی انکار کیتا ہے لیکن ਮੈਨੂੰ ਯਕੀਨ ਹੈ ਕਿ ਮੈਂ ਇੱਕ ਦਿਨ ਤੇਰੇ ਕੋਲ ਆਪਣੀ ਗੱਲ ਮਨਵਾ ਕੇ ਰਾਂਗੀ ਖਲਾਕਾਰ ਮੈਂ ਗਜਰੇਲਾ ਲੈ ਕੇ ਆਈ ਸੀ ਹਮ ਬਾਜੀ ਬਾ ਹਮ ਵਾ ਇਹਗਾ ਤੇ ਬੜਾ ਮਜ਼ੇਦਾਰ ਮੈਂ ਬਣਾਇਆ ਨਾ اچھا ਹੁਣ ਮੈਂ ਚਲਨੀ ਹਾਂ क्यों यार चल एक ही खोनी के देख ला ऐसे बड़े एसी ते तेरे ले भाई वाह ए तो बड़े खूबसूरत है एसीते तेरे लिए तोहफा है ते ई वाले दिन पाने ने तोहफा बहुत बहुत, बहुत शुक्रिया लियास दिल ते करदा है ए सोने दे हुंदे लियास ए मेरी दुनिया दी सब सबसे कीमती सौगात है साहब ਇਹ ਤੇ ਬੜਾ ਚੰਗਾ ਹੋਇਆ है, ਤੁਸੀਂ ਮੈਨੂੰ ਇਕੱਲੇ ਮਿਲ ਗਏ ਹੋ ਅਸਲ 'ਚ ਮੈਂ ਤੁਹਾਡੇ ਕੋਲ ਇੱਕ ਗੁਜ਼ਾਰਿਸ਼ ਲੈ ਕੇ ਆਇਆ ਹਾਂ ਓਏ ਸ਼ਾਕਰ ਪੁੱਤ ਤੂੰ ਖੁੱਲ ਕੇ ਗੱਲ ਕਰ ਗੱਲ ਕੀ ਹੈ ਮਲਿਕ ਸਾਹਿਬ ਇਹ ਕੰਮ ਤੁਹਾਡੇ ਤੋਂ ਇਲਾਵਾ ਕੋਈ ਨਹੀਂ ਕਰ ਸਕਦਾ ਓਹ ਓਹ ਉਹ ਮੈਂ ਕੁਝ ਪਤਾ ਵੀ ਉਹ ਉਹਿਆ ਕਰਾ ਮਸਲਾ ਅੱਲਾਹ ਤੁਸਬ ਸਬਾਹਤ ਮੰਦਦੀਵੀਏ ਤੇ ਨਹੀਂ ਲੈ ਮੰਨੇਗੀ ਮੰਨੇਗੀ ਕਿਵੇਂ ਨਹੀਂ ਮੈਂ ਉਹਦੇ ਪਿਓ ਨੂੰ ਕਵਾਂਗਾ ਸਾਰੇ ਵਿਆਹ ਦਾ ਖਰਚਾ ਮੈਂ ਚੁਕਣਾ ਵੀ ਕੇ ਨਾਲ ਤਾਂ ਇੱਜ਼ਤ ਬਣ ਜਾਂਦੀ ਮੋਛੀ ਕਰਦੇ ਕੋਈ ਤੂੰ ਬੇਕਰ ਬੈਠ ਕੇ ਰੋ ਕੇ ਜਾ ਤੈਨਾਂ ਨੇ ਸਾਡੇ ਇਲੈਕਸ਼ਨਾਂ ਦੀਆਂ ਤਿਆਰੀਆਂ ਚੋਂ ਗੱਲ ਇਲੈਕਸ਼ਨ ਦਾ ਤੂੰ ਸਿੱਫਰ ਹੀ ਨਿਕਲ ਮਾਨਕ ਸਾਹਿਬ ਨੇ ਇਲੈਕਸ਼ਨ ਦੇ ਤਾ ਡਾ ਜਿੱਤਿਆ ਜਿਤਾਇਆ ਵਾ ਤੋ ਕੋਈ ਟੋਲੇ ਲੱਗਦਾ ਜੁਪੜੀ ਕੋਈ ਨਹੀਂ ਹੈਗਾ ਬਈ ਬੇਸ਼ੱਕ ਨਹੀਂ ਨਹੀਂ ਨਹੀਂ ਉਹ ਬੌਲੀਆਸ ਵੇਹੋ ਬਕਰੇ ਓ ਕਿਉਂ ਓ ਇਹਨਾਂ ਵਿੱਚ ਵੇਖਣ ਵਾਲੀ ਕਿਹੜੀ ਗੱਲ ਐ ਨਾ ਤੈਨੂੰ ਮਲਕ ਸਾਹਿਬ ਦੀ ਖੁਸ਼ੀ ਚੁਪਦੀ ਐ ਝੁੰਡੀਆਂ ਮਾਰਦੀ ਐ ਓਏ ਰਾਮਨਾਲ ਗੱਲ ਤੂੰ ਓ ਗੱਲ ਨੂੰ ਬਹੁਤਾ ਵਧਾਈ ਨਾ ਜਾ ਓਏ ਮੇਰਾ ਨਹੀਂ ਤੁਹਾਡਾ ਕੁਰਬਾਨੀ ਦੇ ਜਾਨਵਰ ਨੇ ਤੇ ਇਹਨਾਂ ਦੀ ਇਸਤਰਾ ਨੂੰ ਕਿੱਥੇ ਲਿਖਿਆ ਹਰ ਲੋ ਇਹਨੂੰ ਪਕੋ ਮੋਰਨ ਕਰੋ ਖਬਰਦਾਰ ਖਬਰਦਾਰ ਦੇ ਲੈ ਆ ਸਕਦੇ ਨਹੀਂ ਆ ਚੁੱਕੇ ਤੇ ਉਹ ਲਿਕੇ ਮਲਕ ਸਾਹਿਬ ਇਹਨੇ ਸਾਡੀ ਬੜੀ ਬੇਇੱਜ਼ਤੀ ਕੀਤੀ ਹੈ ਜੀ ਆ ਚੱਲ ਚੱਲ ਔਰ ਤਹਵਾ ਜਾ ਮਹੱਲੇ ਚ ਇਸ ਤਰ੍ਹਾਂ ਦੀ ਹਰਕਤ ਹੋਈ ਤੇ ਚਲੋ ਆਓ ਮਲਕ ਸਾਹ ਨੂੰ ਦੱਸਿਏ ਤੋਰੀ ਆ ਦੇ ਕੋਈ ਗੱਲ ਨਹੀਂ ਯਾਰ ਸਾਡਾ ਨੰਨ ਦਫਾ ਕਰਾ ਦਿੰਦਾ ਮੇਰੇ ਨਾਲ ਚੱਲ ਮਾਸੀ ਜੀ ਸ਼ੀਤਾਂ ਅਸਾਂ ਤੇ ਗੱਲ ਵੱਧ ਨਹੀਂ ਸਕਦੀ ਏ ਇੰਤਾਂ ਮਲਕ ਤੇ ਬੰਦਿਆਂ ਨੇ ਇਲਾਕਾ ਜੋ ਗੱਲ ਕੀਤੀ ਬਿਲਕੁਲ ਠੀਕੀ ਨਾਲੇ ਲੱਖ ਸਾਹਿਬ ਤੜੀ ਬੜੀ ਬੇਇਜ਼ਤੀ ਹੋਈ ਏ ਦੀ ਓਏ ਤੁਹਾਡੀ ਨਹੀਂ ਮੇਰੀ ਬੇਇਜ਼ਤੀ ਹੋਈ ਏ ਬੋਲਾ ਸਾਹਿਬ ਯਾਸ ਮਾਫ ਤੁਹਾਨੂੰ ਕਸੂਰ ਨਹੀਂ ਸਾਰਾ ਕਸੂਰ ਮੇਰਾ ਹੈ ਬਹੁਤ ਨਹੀਂ ਛੋਟੇ ਮਰਦ ਕਸੂਰ ਨਹੀਂ ਅੱਜ ਸਾਰੀ ਨੇ ਬਤਾਈ ਸੀ ਸਭੇ ਸਾਰਾ ਚੂਨੂ ਸੇਰੀ ਆਸਤੇ ਅਮਿਤ ਮਲਕ ਜੋ ਸੁਪਨੋ ਪੁਰਾਏ ਪਿਆ ਕਿਦਰੇ ਉਹ ਅੱਜ ਤੇ ਉਹਦੇ ਤੁਹਾਡੇ ਬੰਦਿਆਂ ਨੂੰ ਲਲਕਾਰਾ ਵੀ ਮਾਰਿਆ ਮਲਕ ਸਾਹਿਬ ਤੇ ਮੈਂ ਆਪ ਉਹਦਾ ਮਖੂਫ। ਦਾ ਕਿ ਪੀੜਾ ਨਾ ਆਵੇ ਜਾਨ। ਜੰਨ ਕਰ ਤੂੰ ਆਪ ਇਹਦਾ ਕੋਈ ਬੰਦੋਬਸਤ ਕਰ। ਤੁਸੀਂ ਆਪ ਉਹਦੀ ਪ੍ਰੈਸ ਸਵਿਚ ਹਟਾ ਵੀ ਪਤਾ ਤੇ ਨਾਲੇ ਉਹਦੇ ਤੇ ਕੋਈ ਕੇਸ ਪਵਾ ਦੇ। ਨੂੰ ਮੇਰ ਕਿ ਫੇਰ ਐਂ ਵੀ ਚੋਣ ਨੂੰ ਤੇ ਪੁੱਛੋ ਕੀ ਕਰਦਾ ਫਿਰ ਜਿਆਦਾ ਵੀ ਗੱਲ ਇਹ ਰੋ ਕੱਲ ਤੋਂ ਕੋਈ ਜ਼ਰੂਰਤ ਨਹੀਂ ਤੈਨੂੰ ਉਸ ਵੈਲਫੇਅਰ ਸੁਸਾਇਟੀ ਦੇ ਦਫ਼ਤਰ ਜਾਣ ਦੀ ਔਰ ਉਸ ਦਫੰਗੇ ਇlias ਦੇ ਨਾਲ ਉੱਠਣ ਬੈਠਣ ਦੀ ਮੱਲੇ ਦੇ ਮਾਮਲੇ ਮੈਂ ਆਪ ਵੇਖ ਲਾਂਗਾ ਅੱਬਾ ਜੀ Elias ਦਾ ਕੋਈ ਕਸੂਰ ਨਹੀਂ ਸੀ ਸਾਡੇ ਮੁਲਾਜ਼ਮ ਨੇ ਖਾਮ ਖਾ ਉਹਦੇ ਨਾਲ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਂ, ਸ਼ਾਵਾਰਚੇ ਭਾਈ ਤੇ ਤੂੰ ਉਹਦੀ ਬਾਤ ਹੀ ਸਾਡੇ ਬੰਦਿਆਂ ਦੀ ਬੇਇੱਜ਼ਤੀ ਕੀਤੀ। ਭਰੇ ਬਾਜ਼ਾਰ ਵਿੱਚ ਸਾਰਿਆਂ ਦੇ ਸਾਹਮਣੇ ਕੀ ਇੱਜ਼ਤ ਰਹਿ ਗਈ ਮੇਰੀ? ਓਏ ਮੈਂ ਕੱਲ ਨੂੰ ਯੂਸਫ ਠੀਕ ਕੰਬੈ ਉਹ ਮਾ ਜੀ ਤੁਸੀਂ ਵਿੱਚ ਨਾ ਬੋਲਿਆ ਕਰੋ ਠੀਕ ਹੈ ਬੇਟਾ ਜਦ ਤੈਨੂੰ ਆਪਣੇ ਰਬ ਰਸੂਲ ਦਾ ਡਾਇਰੀ ਨਹੀਂ ਰਿਹਾ ਤੇ ਮੈਂ ਕੌਣ ਹੁੰਨੀ ਆ ਬੋਲਣ ਵਾਲੀ ਸਾਲਿਕ ਤੁਜੀ ਮਾਫ ਕਰਦਾ ਜੀ चाचे ਚਾਚੇ ਨੀਫੁਰਨ ਮਿਲਣ ਆਇਆ ਸੀ ਅੱਬਾ ਜੀ ਤੇ ਕਾਰਨੀ ਠੀਕੇ ਫਿਰ ਮੈਂ ਚੱਲਦਾ ਮੈਂ ਤੁਹਾਡੇ ਕੋਲੋਂ ਇੱਕ ਗੱਲ ਪੁੱਛਣੀ ਸੀ ਕਿਹੜੀ ਗੱਲ ਉਹ ਗੱਲ ਇਹ ਕੀ ਹੈ ਕਿ ਚਾਚੇ ਨੀਫੁਰੀ ਚਾਹੁੰਦੇ ਨੇ ਕਿ ਮੇਰਾ ਤੁਹਾਡੇ ਨਾਲ ਪਤਨੀ ਜੀ ਪਰ ਚਾਚੇ ਨੀਫੋਰਾ ਤੇ ਮਲਕ ਸਾਹਿਬ ਨਾਲ ਹਮ ਗਲਤੀ ਕੀਤੀ ਸੀ। ਅੱਛਾ ਹੈ। ਇਹ ਤੁਹਾਡਾ ਮਸਲਾ ਨੇ। ਰਾਬਾ ਜੀ ਨਾਲ ਆਪ ਹੀ ਗੱਲ ਕਰ ਲਾ। ਦੱਸਿਓ ਵੀ ਮੇਰਾ ਹਲੀ ਸ਼ਾਦੀ ਦਾ ਕੋਈ ਇਰਾਦਾ ਤਾਂ ਨਹੀਂ। ਠੀਕ ਹੈ ਜੀ। ਜਿਵੇਂ ਤੁਹਾਡੀ ਮਰਜ਼ੀ। ਪੁੱਛਣਾ ਤੇ ਮੇਰਾ ਫਰਜ਼ ਹੀ ਨਾ ਜੀ। ਦਾ ਫਰਜ਼। मां जी मैं आज कॉलेज गया था तो मैंने पता लगा कि मेरे दाखले की फीस तारी जा चुकी है। मेनू लगता है कि मेरे दाखले दे 5000 रुपए यूसुफ ने तारे होने। आई होप पुतरे। ओह ये रकम मैं दी थी सी। तू सी? साडे को लेनी रकम कित्थों आई? पुतरे मैं कमी की पाई हुई सी। ओ निकलीए। मां जी असल गल दसो। तानू मेरी कसम। पुतरे उन्हें मेरे ਕੋਲੋਂ इजाज़त ਲੈ तेरी ਤੇਰੀ ਫੀਸ ਜਮ ਕਰਾਈ ਦੀ ਉਹਨੂੰ ਪਤਾ रकम कबूल नहीं ਰਕਮ पर ਨਹੀਂ ਕਰਨੀ ਪਰ माजी ਮੈਂ ਉਹ ਕਹਿੰਦਾ ਸੀ ਇਹ ਰਕਮ ਉਦਾਰ ਸਮਝ ਕੇ ਕਬੂਲ ਕਰ ਲੈ ਦੇਖਣਾ ਚਾਹਣਿਆ ਜਦ ਤੈਨੂੰ ਨੌਕਰੀ ਮਿਲ ਜਾਏਗੀ ਨਾ ਤੂੰ ਯੂਸਫ ਨੂੰ ਇਹ अब्बू जी मैं नहीं पता मैं ताड़े को इस बारी ईटी 20000 लानी है ओए पूतर बसला ही कोई नहीं जो कहेंगे होते आगा <laughs> मलिक साहब मलिक साहब ये साहब कहते हो गसब हो गया जी दादी दोमे बकरे चोरी हो गए ने की कह रहे हो मलिक साहब मेनू ते पूरा यकीन है, है ना बहुत इयास्त है ओद दी ਤੇ ਦੋਵੇਂ ਬੱਗਲੇ ਚੋਰੀ ਕਰ ਰਹੇ ਸਰ ਇਹ ਗੱਲ ਤੇ ਮੈਂ ਹੁਣੇ ਪੁਲਿਸ ਨੂੰ ਫੋਨ ਕਰਦਾ ਆਂ ਆਪੇ ਬਰામਹ ਕਰਾ ਵੀ ਯਕੀਨ ਹੈ ਕਿ ਇਹ ਕੰਮ ਦੇ ਮਾਲਕ ਸਾਹਿਬ ਦੀ ਇਹ ਚੋਰੀ ਹਰ ਕੀਮਤ ਤੇ ਨਾ ਤੇਰੇ ਕੋਲੋਂ ਕਢਾਣੀ ਜੇ ਤੁਸੀਂ ਇਸ ਗੱਲ ਤੇ ਅੜੇ ਹੋਏ ਹੋ ਇਕਰਾਰ ਮੇਰੇ ਕੋਲ ਹੀ ਕਰਵਾਣਾ ਹੈ ਉੱਤੇ ਫਿਰ ਮੈਂ ਕੀ ਕਰ ਸਕਦਾ ਏ ਮਲਕ ਮਾਮਲਾ ਹੈ। ਅਗਰ ਅਸੀਂ ਆਪਣੇ ਹਰਬੇ ਇਸਤੇਮਾਲ ਕੀਤੇ ਤੇਰੇ ਰਿਸ਼ਤਾ ਵੀ ਮੰਨਨਗੇ। ਇੰਸਪੈਕਟਰ ਸਾਹਿਬ ਤੁਸੀਂ ਮੈਨੂੰ ਹੱਥ ਨਹੀਂ ਲਾ ਸਕਦੇ। ਮੈਂ ਚੋਰੀ ਨਹੀਂ ਕੀਤੀ। ਤੇ ਜੇ ਮਲਕ ਸਾਹਿਬ ਦਾ ਤੁਹਾਡੇ ਤੇ ਐਨਾ ਹੀ ਦਬਾਅ ਹੈ ਤੇ ਲਿਆਓ ਮੈਂ ਇੱਕ ਬਿਆਨ ਤੇ ਦਸਤਖਤ ਕਰਨਾ ਵਾ। ਤੇ ਫਿਰ ਮੇਰਾ ਵਕੀਲ ਅਦਾਲਤ ਵਿੱਚ ਆਪ ਸੱਚ ਤੇ ਝੂਠ ਦਾ ਨਤਾਰਾ ਕੱਟ ਦੇਗਾ। ਹੁਣ ਮਾਲ ਦੀ ਬਰਾਮਦਗੀ ਅਸੀਂ ਆਪੇ ਕਰਾ ਲਾਂਗੇ। ਇਹਨੂੰ ਹਵਾਲਾ ਲਓ ਜੀ ਸੱਚ ਸਾਹਮਣੇ ਆ ਗਿਆ ਜੀ। ਯਾਤ ਸਨੇਕ ਵਾਲੇ ਜੁਰਮ ਕਰ ਲਿਆ ਕਿ ਮਾਲ ਬਰਾਮਦ ਹੋ ਗਿਆ। ਮਾਲ ਵੀ ਬਰਾਮਦ ਹੋ ਜਾਏਗਾ ਵੀ ਚੰਗਾ ਹੋ ਗਿਆ। ਪੁੱਤਰ ਤੂੰ ਕਹਿਆ ਸੀ ਨਾ ਮੈਂ ਪਿੰਡ ਚਲੀ ਜਾ। ਤੇ ਮੈਂ ਪਿੰਡ ਜਾ। मैं भी दादी जी ना चले मैं भी उनोथे रहवांगा ओए ओए तेरा दिमाग ठीक है ओ दे मां उदी दावत पे पछो assi tere biya di tarikh मैं नहीं रोक सकता पुत्र अपनी मां दे अरमाना ना रोओ ओए ऐ कुछ अपनी मां दा ही ख्याल कर ले ਦੇ ਕੋਤਰ ਨੂੰ ਤੂੰ ਦੋ ਗੁਣਾ ਹਵਾ ਲਾਤ ਵਿੱਚ ਬੰਨ ਕਰਵਾ ਦਿੱਤਾ ਕੋਨੇ ਵੀ ਤੈਨੂੰ ਮਨਾਨਾ ਉਹ ਉਹ ਮਾਜੀ ਉਹ ਮੁਜਰਮ ਏ ਉਹਨੇ ਇਕਬਾਲੇ ਜੁਰਮ ਕੀਤਾ ਹੈ ਕਿ ਬਕਰੇ ਉਹਨੇ ਹੀ ਚੋਰੀ ਕੀਤੇ ਨੇ ਤੂੰ ਮੇਰੇ ਸਿਰ ਤੇ ਹੱਥ ਰੱਖ ਕੇ ਕਸਮ ਖਾ ਤੇਰਾ ਦਿਲ ਕਹਿੰਦਾ ਹੈ ਕਿ ਇリアਸ ਚੋਰ ਉਹ ਮਾਜੀ ਜੁਕੇ ਵਾਲੇ ਸਾਹਿਬ ਯਾ ਮੇਰੀ ਗੱਲ ਸੁਣ ਲੈ ਦਰਾ ਉਹ ਜੋ ਗੱਲ ਕਰਨੀ ਹੈ ਇੱਥੇ ਕਰਨਾ ਹੈ ਮੈਂ ਕੈਮਰੇ ਦੇ ਸਾਹਮਣੇ ਨਹੀਂ ਕਰਨੀ ਜੀ ਇਹ ਗੱਲ ਉਹ ਜਾ ਭਾਈ ਸੁਣ ਕੀ ਕਹਿੰਦਾ ਗੱਲ ਨਹੀਂ ਮੰਨਦੇ ਲੋ ਸੁਣ ਲਵੋ ਅਸਲਾ ਕੀ ਕਤ ਕੀ ਹੈ ਹਾਂ ਬਈ ਬਲਕ ਸਾਹਿਬ ਇਲਿਆਸ ਬਹੁ ਬੇਕਸੂਰ ਹੈ ਜੀ ਇਹ ਸਾਰਾ ਚੱਕਰ ਜਿਹੜਾ ਹੈ ਨਾ ਸ਼ਾਗੀਰ ਬਾਬਲੇ ਚਲਾਇਆ ਸੀ ਜੀ ਇਹ ਬਤ ਨਾ ਬੇਤਰਾਂ ਤਾਂ ਇਹ ਕੀ ਆ ਰਿਹਾ ਜੀ ਸ਼ਾਗੀਰ ਬਾਬੂ ਸੁਬਾ ਦੀ ਜਿੰਨਰ ਵਿਆਹ ਕਰਨਾ ਸਾਰਾ ਚੱਕਰ ਉਹ ਚਲਾਇਆ ਤੇ ਬੱਕਰੀਆਂ ਫਿਰ ਜਾ ਕੇ ਤੇ ਛੇਕੂ ਪੂਰਾ ਫਾਲਤ ਤੇ ਪੁਚਾ ਦੇ। ਤੇ ਲਿਆਜ਼ ਬਾਹ ਨੂੰ ਆਪਣਾ ਵਫਾਧਾ ਪੂਰਾ ਕਰਨ ਲਈ ਮੇਰੇ ਨਜ਼ਰ ਠੀਕ ਹੈ। ਮੈਂ ਮਰੇ ਫੋਨ ਕਰਕੇ ਆਪਣਾ ਪਰਚਾ ਵਾਪਸ ਲਾ ਦਿਨਾ ਪਰ ਸ਼ਾਕਰ ਹੈਨਾ ਇਹ ਉਤੇ ਮੈਂ ਜ਼ਰੂਰ ਕਰਨ ਹੁੰਦੇ ਆ ਵਾਲੇ ਕਰਨਾ ਸ਼ਾਕਰ ਬਾਉ ਸਾਡੇ ਤੁਹਾਡੇ ਕੋਲ ਹੀ ਆ ਰਿਹਾ ਜੀ ਮਿਲਣ ਲਈ ਚਲ ਤੂੰ ਚ ਚੱਲ बेतरमल साहब अली आस में ले गया जी सर जी इंस्पेक्टर साहब मालिक साहब ने पर्चा वापस ले लिया तू हम जा सकते हैं शुक्रिया इंस्पेक्टर साहब सर जी नागा ठाठ खाना पता कर लिया जी ਆਲਿਗੋ ਵਾਲਾ ਸਾਡੀ ਅਲਿਆਸ ਤੇ ਇੱਥੇ ਆਹੋ ਕਿ ਉੱਥੇ ਬੈਠਾ ਜਿੱਥੇ ਇਹਨੂੰ ਬੈਠਾ ਹੋਣਾ ਚਾਹੀਦਾ ਹੈ ਤੂੰ ਹੁਣ ਉੱਥੇ ਜਾਣ ਲਈ ਤਿਆਰ ਹੋ ਜਾ ਜਿੱਥੇ ਤੈਨੂੰ ਹੋਣਾ ਚਾਹੀਦਾ ਹੈ ਪੁਲਿਸ ਸਟੇਸ਼ਨ ਮਲਕ ਸਾਹਿਬ ਮੈਂ ਸੋਚਿਆ ਕਿ ਐਵੇਂ ਕਿਸੇ ਮਾਦਾ ਪੁੱਤਰ ਤੇ ਮੈਂ ਨਹੀਂ ਚਾਹੁੰਦਾ ਕਿ ਈਦ ਦੇ ਦਿਨ ادیਮਾ ਘਰ ਬੈਠੀ ਅਥਰੂ ਵਗਾਦੀ ਰਹੇ ਈਦ ਦੇ ਕੁਰਬਾਨ ਦਾ ਦਿਨ ਹੈ ਕੁਰਬਾਨੀ ਪੇਸ਼ ਕਰਨ ਦਾ ਤੇ ਇਸ ਸਦਕੇ ਮੈਂ ਸ਼ਾਕਿਰ ਨੂੰ ਮਾਫ ਕਰਨਾ ਯਾਰ ਬਹੁਤ ਵੱਡਾ ਆਦਮੀ ਹੈ ਜ਼ਿੰਦਗੀ ਤੇਰੇ ਅੱਗੇ ਅੱਖ ਨਹੀਂ ਚੁੱਕ ਸਕਦਾ ਸਭ ਪੁੱਤਰ ਉਹ ਮੈਨੂੰ ਵੀ ਇੱਕ ਗੱਲ ਦੀ ਬੜੀ ਚੰਗੀ ਤਰ੍ਹਾਂ ਸਮਝ ਆ ਗਈ ਹੈ। ਭਈ ਸਾਡੇ ਜੇ ਬੰਦਿਆਂ ਦਾ ਵਿਹਲਾ ਹੁਣ ਮੁੱਕ ਗਿਆ। ਭਈ ਹੁਣ ਇਸ ਮੱਲੇ ਅਗਲੇ ਇਲੈਕਸ਼ਨਾਂ ਤੇ ਅਸੀਂ ਇਹ ਯਾਸ ਨੂੰ ਮੱਲੇ ਕਰਾਂਗੇ। ਬਿਲਕੁਲ ਸਹੀ ਹੈ ਬੜਾ। ਸਿੱਲਾ ਜੀ ਆ ਕੀ ਇਨਸਾਫ ਦੀ ਗੱਲ ਹਾਂਜੀ ਬਸ ਹਮਸਾਬ ਇਹੋ ਜਿਹੀ ਨਾ ਬੋਕਤੇ ਕੋਈ ਚੋਤਾ ਬੁੜਾ ਜਿਹਾ ਤੇ ਹੋਣਾ ਚਾਹੀਦਾ ਗਾ ਜੀ ਹੋਵੇਗਾ ਜੇ ਜਿਹੜੇ ਬੱਕਰੇ ਲਿਆਦੇ ਨਾ ਮਹਿੰਗੇ ਅਸੀਂ ਇਹ ਸਾਡੇ ਮੱਲੇ ਵੱਲੋਂ ਇجتماਈ ਕੁਰਬਾਨੀ ਹੋਵੇ